ਦੋਸਤੋ मीरी पीरी ਦੇ ਮਾਲਕ ਸ੍ਰੀ गुरु ਹਰਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ 1595 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਘਰ ਹੋਇਆ ਤੇ ਆਪ ਜੀ ਦੇ ਤਿੰਨ जी ਮਾਤਾ ਨਾਨਕੀ ਜੀ ਮਾਤਾ ਦਮੋਦਰੀ ਜੀ ਤੇ ਮਾਤਾ ਮਹਾਦੇਵੀ ਜੀ ਨਾਲ ਹੋਏ ਤੇ ਇਹਨਾਂ ਤੋਂ ਆਪ ਗੁਰੂ तेग ਭਦਰਜੀ जी, ਗੁਰਦਿੱਤਾ ਜੀ जी, ਸੂਰਜਮੱਲ ਜੀ जी, ਅਨੀਰਾਏ अनी राय जी, ਜੀ अटल जी ਬੀਰੋ बीबी बीरो जी, दोस्तों, ਦੀਨ ਦੁਖਿਆਂ ਦੇ ਹਮਦਰਦੀ ਸਨ ਤੇ ਇਸ ਕਾਰਨ ਉਹਨਾਂ ਦੀ ਲੋਕਪ੍ਰਿਅਤਾ ਲੋਕਾਂ ਵਿੱਚ ਬਹੁਤ ਜ਼ਿਆਦਾ ਵੱਧ ਗਈ ਸੀ ਜਿਸ ਤੋਂ ਖਫਾ ਹੋ ਕੇ ਜਹਾਂਗੀਰ ਨੇ ਉਹਨਾਂ ਨੂੰ 1612 ਵਿੱਚ ਗਵਾਲੀ ਦੇ ਕਿਲੇ ਵਿੱਚ ਕੈਦ ਕਰ ਲਿਆ ਸੀ ਤਕਰੀਬਨ ਡੇਢ 14 ਵਿੱਚ ਫਕੀਰ ਮੀਆਂ ਮੀਰ ਦੇ ਕਹਿਣ ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾ ਕੀਤਾ ਪਰ ਗੁਰੂ ਜੀ ਇਕੱਲੇ ਰਿਹਾ ਹੋਂਦੇ بجائے ਬਵੰਜਾ ਰਾਜੇ ਨੂੰ ਆਪਣੇ ਨਾਲ ਰਿਹਾ ਕਰਵਾ ਕੇ ਲੈ ਆਏ ਇਸ ਦਿਨ ਨੂੰ ਹੀ ਸਿੱਖਾਂ ਵਿੱਚ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ